ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਸਾਡਾ ਸਿਨੇਮਾ ਬਹੁਤ ਤਰੱਕੀ ਵਾਲੇ ਪਾਸੇ ਜਾ ਰਿਹਾ ਹੈ ਉਪਾਸਕਾ ਜੀ ਨੇ ਜਿਵੇਂ ਦੱਸਿਆ ਕਿ ਜਿਹੜਾ ਸਾਡਾ ਦੌਰ ਸੀਗਾ ਤੇ ਅੱਜ ਦਾ ਦੌਰ ਆ ਬਹੁਤ ਜ਼ਿਆਦਾ ਫਰਕ ਹੈ ਚਾਹੇ ਹੋ ਫਿਲਮ ਦੀ ਸਟੋਰੀ ਹੋਵੇ ਚਾਹੇ ਡਾਇਰੈਕਸ਼ਨ ਹੋਵੇ ਜਾਂ ਆਰਟਿਸਟਾਂ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਅੱਜ ਸਾਨੂੰ ਬਹੁਤ ਅੱਛੇ ਅੱਛੇ ਡਾਇਰੈਕਟਰ ਪ੍ਰੋਡਿਊਸਰ ਮਿਲੇ ਨੇ ਤੇ ਮੈਨੂੰ ਤਾਂ ਸਿਨੇਮੇ ਨੇ ਕਿ ਉਠਾਇਆ ਮੈਂ ਬਿਲਕੁਲ ਗਿਰ ਗਈ ਸੀ ਤੇ ਪਰ ਮੈਨੂੰ ਅੱਜ ਮੈਂ ਤੁਹਾਡੇ ਸਾਹਮਣੇ ਖੜੀ ਆ ਤਾਂ ਮੈਂ ਸਾਰਿਆਂ ਦਾ ਸ਼ੁਕਰੀਆ ਦਾਨ ਕਰਦੀ ਹਾਂ ਜਿੰਨੇ ਵੀ ਸਾਡੇ ਪ੍ਰੋਡਿਊਸਰ ਡਾਇਰੈਕਟਰ ਜਿੰਨੇ ਵੀ ਮੇਰੇ ਸਹਿਯੋਗੀ ਮੇਰੇ ਕਲਾਕਾਰ ਧਿਆਨਪ੍ਰਾਨੇ ਸਾਰਿਆਂ ਨੇ ਮੈਨੂੰ ਦੁਬਾਰਾ ਖੜੀ ਕੀਤਾ ਕਿ ਤੁਸੀਂ ਕੰਮ ਕਰੋ ਬਹੁਤ ਹੌਸਲਾ ਦਿੱਤਾ ਜਸਵੀਰ ਧਰਪੱਲਾ ਜੀ ਨੇ ਦਿਵਾਰਾ ਕਿਹਾ ਕਿ ਤੁਸੀਂ ਕੰਮ ਕਰੋ ਸਾਰਿਆਂ ਨੇ ਬੜਾ ਹੌਸਲਾ ਦਿੱਤਾ ਮੈਂ ਇਸ ਪ੍ਰੋਗਰਾਮ ਤੇ ਰਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਾ ਕਾਫੀ ਦੇਰ ਰੋਗੀ ਗਾਇਨੀ ਚਲੋ ਫਿਰ ਵੀ ਕੋਸ਼ਿਸ਼ ਕਰਦੀ ਆ ਦਿਲ ਦੀਆ ਨਾਲ ਜੁੜਕੀਆਂ ਤਾਰਾ ਅੱਖ ਨੇ ਅੱਖ ਪਛਾਣੀ ਦਿਲ ਦੀਆ ਦਿਲ ਨਾਲ ਜੁੜਕੀਆਂ ਤਾਰਾ ਅੱਖ ਨੇ ਅੱਖ ਪਛਾਣੀ ਖੂਤੋਂ ਪਾੜੀ ਭਲ ਦੀ ਮੇ ਮਿੱਤਰਾ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 اے ملکی تاجوں کیما چل کے ਓਸੇ اس دن تو ਮੇਰੇ ਦੀ دی اس دن تو دل میرے دی اڑج گئی